ਹੋ ਗਿਆ ਹੁਣ ਬਹੁਤ ੱਕੇ ਚੱਲੇ ਬਹੁਤ ਬਦੀਕੀਆਂ ਚੱਲੀਆਂ ਅੱਖਾਂ ਚੋਂ ਅਥਰੂ ਮੁੱਖਗੇ ਰੋ ਰੋ ਕੇ ਗਰੀਬੀ ਨੂੰ ਪਤਾ ਫੋੜ ਦੇ ਸਾਰੇ ਘਰਾਂ ਦੇ ਨਕਸ਼ੇ ਮੈਨੂੰ ਪਤਾ ਹੈ ਉਹੀ ਚੁੱਲਾ ਚੁੱਲਾ ਤਾਂ ਆਖਦੀ ਨਹੀਂ ਆਟਾ ਦਾ ਪ੍ਰਾਂਤ ਨਹੀਂ ਰਜਾਈਆਂ ਚ ਲੋਗੜ ਹੈ ਨਹੀਂ ਕਿਤੇ ਕਿਤੇ ਲੋਗੜ ਹੈ ਇਨੂ ਲਾ ਲਕੇ ਸਿਰ ਤੇ ਇਨੂਆਂ ਦੇ ਨਿਸ਼ਾਨ ਪਾਣਦਾ ਵੀ ਨਹੀਂ ਲੱਭਦਾ ਮਿਲਦਾ ਅੱਪਣ ਡਾਂਟੋਂ ਦਿਆਂ ਨੂੰ ਬੱਠਲ ਟੋਂ ਦਿਆਂ ਨੂੰ ਪਤਾ ਹੀ ਨਹੀਂ ਕਿਨੇ ਸਾਲ ਹੋ ਗਏ ਹਰ ਵਾਰੀ ਐਂ 20 ਸਾਲ ਦੀ नौकरी ਮਿਲੀ ਹੋਵੇ ਨਾ हाँ ਵਾਦੇ ਵੱਡੇ ਵੱਡੇ ਆ कर देंगे जी ਕਰ ਦਿਆਂਗੇ ਜੀ ਸੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਤੁਹਾਨੂੰ ਕਿ ਇਹ ਪਤਾ ਕੀ ਕਿਉਂ ਇਦਾਂ ਕਰਦੇ ਨੇ ਸਰਕਾਰੀ ਸਕੂਲਾਂ ਦੀ ਪੜਾਈ ਜਿਹੜੀ ਉਹ क्यों ਰੋਕੀ ਹੋਈ ਹੈ ਨਾ ਜਾਣ ਕੇ ਇਦਾਂ ਉਹਨਾਂ ਨੂੰ ਪਤਾ ਹੈ ਜੇ ਗਰੀਬ ਦਾ ਬੱਚਾ ਪੜ੍ਹ ਗਿਆ ਨਾ ਤੇ ਅਫਸਰ ਬਣ ਗਿਆ ਜੇ ਅਫਸਰ ਬਣ ਗਿਆ ਇਹ ਉਹਦੇ ਘਰ ਦੀ ਗਰੀਬੀ ਚੱਕ ਦੇ ਜੇ ਗਰੀਬੀ ਚੱਕੀ ਗਈ फिर ਇਹਨਾਂ ਦੇ ਬਹਿਲਾ ਮੂਰੇ ਮੰਤਰੀਆਂ ਨੇ ਕੋਠੀਆਂ ਮੂਰੇ ਧੜਕੀ ਧੜਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਲੈ ਲਿਖੇ ਕੌਣ ਖੜੂ ਆਪਾਂ ਬੰਨ ਲੈਣਾ ਬਸ ਅਸੀਂ ਕੀ ਕੀਤਾ ਦਿੱਲੀ 'ਚ ਸਰਕਾਰੀ ਸਕੂਲ ਇੰਨੇ ਵਧੀਆ ਬਣਾਤੇ ਕਿ ਪ੍ਰਾਈਵੇਟ ਤੋਂ ਵੀ ਵਧੀਆ ਰਿਜ਼ਲਟ ਆਉਂਦਾ ਕੱਲੇ 1 ਸਾਲ 'ਚ ਆਪੇ ਛੇ ਸਾਲ 2.5 ਲੱਖ ਮਾਪਿਆਂ ਨੇ ਆਪਣੇ ਬੱਚੇ ਹੀ ਸਿੰਘ ਮੈਂ ਆਪ ਦੇਖ ਕੇ ਇੱਕ ਡੀਸੀ ਦਾ ਬੱਚਾ ਇੱਕ ਜੱਜ ਦਾ ਬੱਚਾ ਤੇ ਇੱਕ ਰਿਕਸ਼ੇ ਵਾਲੇ ਦਾ ਜਾਂ ਝੁੱਗੀ ਝੋਪੜੀ ਵਾਲੇ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਇੱਕੋ ਕਿਤਾਬ ਪੜ੍ਹਦੀ ਆਪਾਂ ਨੂੰ ਕਿਤਾਬਾਂ ਹੀ ਨਹੀਂ ਮਿਲਦੀਆਂ ਉਹ ਜਿਹੜੇ ਅਫਸਰ ਬਣਾਉਂਦੀਆਂ ਨੇ ਲੈ ਕਰੋ ਸ਼ਰਤ ਲਾ ਆਪਾਂ ਇੱਥੇ ਬੇਲੇ ਚ ਚਾਰ ਬੱਚੇ ਜਿਹੜੇ ਸ਼ਹਿਰ ਨੇ ਉਹਨੂੰ ਲੈ ਨਹੀਂ ਲਤਵਾਓ ਉੱਥੇ ਬਈ ਦਾਖਲਾ ਜਿੱਥੇ ਰਾਹੁਲ ਗਾਂਧੀ ਹੋਰੀ ਪੜੇ ਨੇ ਦਵਾਓ ਦਾਖਲਾ ਉੱਥੇ ਸੁਖਵੀਰ ਵਾਦਲ ਹੋਰੀ ਜਿੱਥੇ ਪੜੇ ਨੇ ਮਜੀਠੀ ਹੋਰੀ ਪੜੇ ਨੇ ਫੀਸ ਕਰਾ ਦਿਓ ਮਾਫਲ 2 ਸਾਲਾਂ ਬਾਅਦ ਰਿਜ਼ਲਟ ਦੇਖ ਲਿਓ ਫਰਸਟ ਕੌਣ ਹੋ ਫਰਸਟ ਹੋ ਨਹੀਂ ਆਉਂਦੇ ਹੁੰਦੇ ਲੋਕੋ ਜਿਹੜੇ ਸੋਨਿਆਂ ਦੇ ਚਮਚੇ ਮੂੰਹ ਚ ਲੈ ਕੇ ਜਾਂਦੇ ਨੇ ਫਰਸਟ ਸਾਡੇ ਬਾਣਦਿਆਂ ਮੰਝੇ ਵਾਲੀ ਆਉਂਦੇ ਨੇ ਪਰ ਕਰੀਏ ਕੀ ਮੌਕਾ ਨਹੀਂ ਮਿਲਦਾ ਮੌਕਾ ਨਹੀਂ ਮਿਲਦਾ ਇੱਥੇ ਬਸ ਭੁੰਮੀ ਜਾਂਦੇ ਆ। ਬਸ ਤੇ ਹੀ ਬੰਦੇ ਹੰਝਾ ਲਈ ਜਾਂਦੇ ਨੇ। ਹਾਂ, ਉਹੀ ਜਾਂਦੇ ਨੇ ਜੀ। ਹਾਂ, ਜਿਨ੍ਹਾਂ ਨੂੰ ਅੱਤਵਾਦੀ ਕਹਿੰਦੇ ਸੀ ਨਾ ਕਿਸਾਨਾਂ ਨੂੰ ਉਹਨਾਂ ਦੇ ਈ ਪੁੱਤ ਸਾਰੇ ਸਾਡੇ ਪਿੰਡ ਦੇ ਦੋ ਮੁੰਡੇ ਸ਼ਹੀਦ ਹੋਏ ਨੇ। ਉਹ ਆਪਣੇ ਮੇਰੇ ਮਿੱਤਰ ਸੀਗੇ ਉਹ ਦੋਨੇ। ਅਸੀਂ ਉਹਨਾਂ ਦਾ ਬੁੱਤ ਵੀ ਲਾਇਆ ਉਹਨਾਂ ਦੇ ਨਾਂ ਤੇ ਲਾਇਬ੍ਰੇਰੀ ਬਣਾਈ ਹੈ। ਗੋਲਿਆਖਾਨ खान ਕਹਿੰਦਾ ਮਨ ਸਾਵੇ ਸਾਡੇ ਗਰੀਬ ਬੰਦ ਜਨਤਾ ਦੀ ਜਾ ਕੇ ਬਾਹਰਾਂ ਤੇ ਦਿੰਦੇ ਅਸੀਂ ਦੀਆਂ ਲੀਡਰਾਂ ਦਾ ਕੋਈ ਬੰਦਾ ਦਗਾ ਦੇ ਲੈ ਲੈ ਲੈ ਉਹਨਾਂ ਦਾ ਮੁੰਡਾ ਕੋਈ ਬੇਰਜ਼ਗਾਰ ਨਹੀਂ ਹੈਗਾ ਨਾਲੇ ਸਾਰੇ ਇਹਨੇ ਕੰਮ ਨੂੰ ਪਾਇਆ ਜੇ ਗਲੀਆਂ ਨਾਲ ਇਹਦਾ ਗਲੀਆਂ ਨਾਲ ਨਹੀਂ ਬਣੇਗਾ ਸਾਡੇ ਧਰਮ ਸਾਹਿਬ ਹੀ ਆ ਆ ਬੇਚਾਰੀ ਖੜੀ ਐ ਅੱਜ ਦੇ ਦਿਓ ਇੱਕ ਵਾਰੀ ਸੰਭ ਕਰ ਲੇ ਜਿੰਨਾ ਵੀ ਹੁਣ ਤੱਕ ਮੇਰੇ ਕੋਲੇ ਸੱਤ ਸਾਲ ਤੋਂ ਐਮਪੀ ਐ ਮੈਂ ਕਦੇ ਵੀ ਕਿਸੇ ਅੱਧੇ ਕੰਮ ਵਾਸਤੇ ਪੈਸੇ ਨਹੀਂ ਦਿੱਤੇ ਮੈਂ ਮੈਂ ਕੀ ਕਰਦਾ ਖਰਚ ਕਰ ਲੋ ਜਿਵੇਂ ਮੰਗਵਾਲ ਕੇ ਲਈ 10 ਲੱਖ ਰੁਪਏ ਲੈ ਕੇ ਕਹਿੰਦੇ ਚਾਰ ਕਮਰੇ ਬਣਾਉਣੇ ਬਣਾਉਣੇ ਮੈਂ ਕਿਹਾ ਵੀ ਕੰਮ ਕਰ ਦੇ ਮੈਨੂੰ ਮੈਨੂੰ ਮੈਂ ਥੋੜਾ ਜ਼ਿਆਦਾ ਹਾਂ 10 ਲੱਖ ਰੁਪਏ ਮੈਂ ਕਿਹਾ ਕੰਮ ਕਰ ਲੈਬਰ ਥੋਨ ਨਾ ਨਰੇਗ ਗਾਜੂ ਕਰਾਉਣੇ ਨਰਤ ਨਰੇਗ ਗਾ ਇਹਨੂੰ ਕੰਮ ਮਿਲੂ ਨਾਲੇ ਥੋੜੇ ਪੈਸੇ ਵਜ ਜਾਣਗੇ ਕਿਉਂਕਿ ਪੈਸੇ ਨਰੇਗਾ ਤੋਂ ਆਉਣਗੇ ਉਹਨਾਂ ਨੂੰ ਤੇ ਤੁਸੀਂ ਵੱਧ ਵੱਧ ਕੰਮੇ ਪਾ ਲੇ ਉਹਨਾਂ ਨੇ ਪੰਜ ਕੰਮੇ ਪਾ ਲੇ ਮੂਰੇ ਭਾਂਡਾ ਪਾ ਲਿਆ ਤੇ ਨਾਲੇ ਤੇ ਲੋਕਾਂ ਨੂੰ ਕੰਮ ਮਿਲ ਗਿਆ ਨਰੇਗਾ ਨਾਲੇ 87900 ਕੁਛ ਰੁਪਈਆਂ ਦਾ ਚੈੱਕ ਡੀਸੀ ਗਿਆ ਸਾਰੇ ਕੰਮ ਮੁਕਿਆ ਡੀਸੀ ਨੂੰ ਪਹਿਲੀ ਵਾਰ ਸੁਣ ਕਿ ਲੋਕ ਗ੍ਰਾਂਟ ਕੇ ਪੈਸੇ ਵਾਪਸ ਕਰਦੇ ਸਰ ਜੀ ਬੇਨਿਆ ਸਰ ਜੇ ਲੀਡਰ ਮਾਨਦਰ ਹੋ ਜਾਣ ਲੋਕਾਂ ਵੀ ਮਾਨਦਰ ਹੋ ਜਾਣਗੇ उस करके मैं तो बिल्कुल मैं तो आप कॉलेज परन वेले संतरा मुदासी बहुत गया मैं बहुत ट्रॉफीयां जितिया संतरा मुदासी जेड़े